ਦੇ 6 ਮਹੀਨਿਆਂ ਤੋਂ ਚੱਲ ਰਹੀ ਹੈ ਕੇਜਰੀਵਾਲ ਦੀ ਕੋਸ਼ਿਸ਼ ਸੀ ਕਿ ਕੋਈ ਨਾ ਕੋਈ ਬੰਦਾ ਲੱਭਾ ਉਹਨੂੰ ਵਿਸ਼ਵਾਸ ਭਗਵੰਤ ਮਾਨ ਤੇ ਨਹੀਂ ਸੀ ਜਦੋਂ ਪਿਛਲੇ 1 ਸਾਲ ਦੇ ਅੰਦਰ ਜਦੋਂ ਵੀ ਕੇਜਰੀਵਾਲ ਆਉਂਦੇ ਤੇ ਪ੍ਰੈਸ ਉਹਨੂੰ ਪੁੱਛਦੀ ਭਗਵੰਤ ਮਾਨ ਨਾਲ ਬੈਠਾ ਹੁੰਦਾ ਉਹਨਾਂ ਦਾ ਪ੍ਰਧਾਨ ਹੈ ਕਿ वो ਪ੍ਰੈਸ ਵਾਲੇ ਭਗਵੰਤ ਮਾਨ ਦਾ ਨਾਂ ਲੰਦੇ ਫਿਰ ਵੀ ਉਹ ਭਗਵੰਤ ਮਾਨ ਦੇ ਹੱਕ 'ਚ ਨਹੀਂ ਬੜੇ ਕੋਸ਼ਿਸ਼ ਕੀਤੀ ਕੇਜਰੀਵਾਲ ਨੇ ਵਕ ਵਕ ਲੋਕਾਂ ਨੂੰ ਵਕ ਵਕ ਪਾਰਟੀਆਂ ਦੇ ਲੋਕਾਂ ਨੂੰ ਲਿਆਉਣ ਦੀ ਕੋਸ਼ਿਸ਼ ਕੀਤੀ ਕਿ ਮੈਂ ਚਿਹਰਾ ਦੇਵਾਂ ਕਿਉਂਕਿ ਉਹਨੂੰ ਟਰਸਟ ਭਗਵੰਤ ਮਾਨ ਤੇ ਸੀ ਅਖੀਰ ਵਿੱਚ ਕੋਈ ਵੀ ਆਮ ਆਦਮੀ ਪਾਰਟੀ ਜਾਣ ਨੂੰ ਤਿਆਰ ਨਹੀਂ ਤੇ ਮਜਬੂਰਨ ਕਿਉਂਕਿ ਇਲੈਕਸ਼ਨ ਆ ਗਿਆ ਕੋਟ ਲੱਗ ਗਿਆ ਹੁਣ ਇਲੈਕਸ਼ਨ ਦਾ ਸਮਾਂ ਆ ਕੀਕ ਭਗਵੰਤ ਮਾਨ ਕੇਪेबल ਹੈ ਪੰਜਾਬ ਦੀ ਅਗਵਾਈ ਕਰਨ ਵਾਸਤੇ ਕੇਜਰੀਵਾਲ ਕੰਧਾਂ दे लिखी ਬੈਠਾ है कि ਕੇਜਰੀਵਾਲ ਨੂੰ ਵਿਸ਼ਵਾਸ ਕਰੋ ਇੱਕ ਮੌਕਾ ਕੇਜਰੀਵਾਲ ਨੂੰ ਦਿਓ ਕੀ ਉਹ ਬੋਰਡ ਪਟੂਗਾ ਤੇ ਕਹੂਗਾ ਹੁਣ ਇੱਕ ਮੌਕਾ ਭਗਵੰਤ ਮਾਨ ਨੂੰ ਦਿਓ ਕਿਉਂਕਿ ਪਿਛਲੇ ਸਾਲ ਦਾ ਮੈਂ ਦੇਖ ਰਿਹਾ ਹਾਂ ਪੰਜਾਬ ਦੇ ਕਿਸੇ ਵਰਕਰ ਆਮ ਆਦੀ ਪਾਰਟੀ ਤੇ ਲੀਡਰ ਨੂੰ ਉਹਨਾਂ ਨੂੰ नहीं जा ਜਾ ਰਿਹਾ ਜੋ ਜਾਂ ਕੇਜਰੀਵਾਲ ਬਿਆਨ ਦੰਦਾ ਜਾਂ ਰਾਗਵ ਜੱਡਾ ਜੋ ਦਿੱਲੀ ਹੋਇਆ ਹੈ ਆਈ ਕਾਰਨ ਹੈ ਤੁਸੀਂ ਦੇਖਿਓ ਕਿ 4 ਐਮਪੀ ਜਿੱਤੇ 3 ਭੱਜ ਗਏ 20 ਐਮਐਲਏ ਜਿੱਤੇ 11 ਭੱਜ ਗਏ ਖੂਨ ਜਿਹੜੇ ਉਮੀਦਵਾਰ ਪਾਰਟੀਆਂ ਛੱਡ ਕੇ ਭੱਜੀ ਜਾਂਦੇ ਆ ਵੋਟਾਂ ਖਰੀਦਣ ਦਾ ਆਪਣਾ ਟਿਕਟਾਂ ਵੇਚਣ ਦੇ ਇਲਜ਼ਾਮ ਲੱਗ ਜਾਂਦੇ ਆ ਜਿਹੜੀ आम आदमी पार्टी जिस ਮੁੱਦੇ ਤੇ ਆਈ ਸੀ ਕਿ ਅਸੀਂ ਕੋਈ ਸਿਆਸੀ ਲੀਡਰ ਨੂੰ ਨਹੀਂ ਦੇਵਾਂਗੇ ਟਿਕਟ ਅਸੀਂ ਫ੍ਰੈਸ਼ ਜਨਤਾ ਤੋਂ ਨੁਮਾਇंदे ਚੁਣ ਕੇ ਉਹ ਬੰਦੇ ਜੇ ਭੇਜਾਂਗੇ ਐਕਤੀ ਸਾਰੇ ਜਿਹੜੀ ਜਿਹੜੀ ਆ ਪਾਰਟੀ ਦੇ ਰਿਜੈਕਟਡ ਲੀਡਰ ਹੈ ਉਹਨਾਂ ਨੂੰ ਸਾਰਿਆਂ ਨੂੰ ਦਿੱਤਾ ਇੱਕ ਦਿਨ ਪਹਿਲੇ ਉਹ ਆਦਮੀ ਬੀਜੇਪੀ 'ਚ ਹੁੰਦਾ ਹੈ ਇੱਕ ਦਿਨ ਬਾਅਦ ਉਹ ਆਮ ਆਦਮੀ ਪਾਰਟੀ ਦਾ ਜੁਆਇਨ ਕਰਕੇ ਕੈਂਡੀਡੇਟ ਬਣ ਜਾਂਦਾ ਹੈ ਕੋਈ ਕਾਲੀ ਦਲ 'ਚ ਹੁੰਦਾ ਹੈ ਇੱਕ ਦਿਨ ਪਹਿਲੇ ਉਹ ਕਾਲੀ ਦਲ ਨੂੰ ਟਿਕਟ ਨਹੀਂ ਦਿੱਤੀ सो so, ਜਿਹੜੀ इमेज ਜਿਹੜੀ ਗੱਲ आम ਆਮ पार्टी खड़ी ਖੜੀ सी ਸੀ ਤਾਂ ਤਾਂ ਤੇ ਉਹ ਸਾਰੀ ਆਪ तोड़ी है क्योंकि ਤੋੜੀ ਹੈ ਕਿਉਂਕਿ ਕੇਜਰੀਵਾਲ ਦਾ ਅਸਲੀ ਨਿਸ਼ਾਨਾ ਹੈ ਭਗਵੰਤ ਮਾਨ ਨੂੰ ਤਾਂ ਕੱਲਾ ਉਹਨੇ 프ਰੰਟ ਰੱਖਿਆ ਹੈ ਅਸਲੀ ਨਿਸ਼ਾਨਾ ਹੈ ਕਿ ਜੇ ਮੇਰੀ ਮੈਜੋਰਟੀ ਪੰਜਾਬ ਚ ਹੁੰਦੀ ਹੈ ਮੁੱਖ ਮੰਤਰੀ ਕੇਜਰੀਵਾਲ ਨੇ ਬੰਨਾ ਹੈ ਆਈ ਕਾਰਨ ਹੈ ਕਿ ਕੇਜਰੀਵਾਲ ਦੇ ਨਾਤੇ ਕੇਜਰੀਵਾਲ ਨੂੰ ਇੱਕ ਮੌਕਾ ਦਿਓ ਕਿਤੇ ਪੰਜਾਬ ਦੇ ਕਾਂਗਰਸ ਦੇ ਲੀਡਰ ਦੀ ਕੋਈ लीडर ਦੇ ਆਮ ਆਦਮੀ ਪਾਰਟੀ ਲੀਡਰ ਦੀ ਕਰਦੀ ਪੰਜਾਬ ਦੇ ਕਿਸੇ ਲੀਡਰ ਨੂੰ ਕੇਜਰੀਵਾਲ ਵਿਸ਼ਵਾਸ ਨਹੀਂ ਕਰਦਾ ਤੇ ਕੇਜਰੀਵਾਲ ਇਕੱਲਾ ਆਪਣਾ ਹੀ ਨਾਂ ਲੈਣਾ ਚਾਹਣਾ ਹੈ ਤੇ ਜਿਹੜੇ ਪਾਰਟੀ ਪ੍ਰਧਾਨ ਜਿਹੜਾ ਭਗਵੰਤ ਮਾਨ ਜੀ ਹੈ ਉਹਨਾਂ ਬਾਰੇ ਜਿਵੇਂ ਭਗਵੰਤ ਮਾਨ ਇੱਕ ਉਹ ਇਨਸਾਨ ਹੈ ਜਿਨੇ ਆਪਣੀ ਮਾਂ ਦੀ ਝੁੱਟੀ ਸੌ ਖਾਦੀ जिले ਜ਼ਿਲ੍ਹੇ ਦੀ ਇੱਕ ਰੈਲੀ सारे पंजाब ਸਾਰੇ ਪੰਜਾਬ ਦੇ ਲੋਕ ਉਹਨਾਂ ਦੀ ਵੀਡੀਓ ਦੇਖਦੇ पी के ਮਾਨ ਸ਼ਰਾਬ ਪੀ ਕੇ ਕਿਤੇ ਸੜਕ ਤੇ ਡਿੱਗ ਪੈਂਦਾ ਸੀ ਕਿਤੇ ਪੁਲਿਸ ਵਾਲੇ ਫੜ ਕੇ ਲੈ ਕੇ ਜਾਂਦੇ ਸੀ ਗੱਡੀ ਚਵਾੜਦੇ ਸੀ ਕਿਤੇ ਉਹਦੀ ਰੋਟੀ ਖਾਂਦੇ ਦੀਆਂ ਤੇ ਫੁੱਟ ਕਿ ਕਿਵੇਂ ਕਿਸ ਤਰੀਕੇ ਨਾਲ ਬੰਦਾ ਬਣਿਆ ਫਿਰਦਾ ਤੇ ਫਿਰ ਉਹਨੂੰ ਮਜਬੂਰ ਕੀਤਾ ਕਿ ਤੂੰ ਜਾ ਕੇ ਸੌਂ ਖਾ ਕੇ ਸ਼ਰਾਬ ਛੱਡੇਗਾ ਉਸ ਇਨਸਾਨ ਨੇ ਆਪਣੀ ਪੂਰੀ ਭਰੀ ਸੰਗਤ ਸਾਹਮਣੇ ਪੂਰੇ ਪੰਜਾਹ ਸਾਹਮਣੇ ਆਪਣੇ ਮਾਂ ਦੇ ਸਿਰ ਤੇ ਹੱਥ ਰੱਖ ਕੇ ਸੌਂ ਖਾਦੀ ਕਿ ਮੈਂ ਅੱਜ ਤੋਂ ਸ਼ਰਾਬ ਛੱਡੂੰਗਾ ਉਸ ਦਿਨ ਦੇ 3 ਦਿਨ ਬਾਅਦ ਫਿਰ ਤੋਂ ਸ਼ਰਾਬ ਪੀ ਬੈਠਾ ਹੈ ਅੱਜ ਬੱਚਾ ਬੱਚਾ ਜਾਂਦਾ ਅੱਜ ਤੱਕ ਉਹ ਸ਼ਰਾਬ ਪੀ ਰਿਹਾ ਜਿਹੜਾ ਬੰਦਾ ਆਪਣੀ ਮਾਂ ਦੀ ਝੁੱਡੀ ਸੌਂ ਖਾ ਸਕਦਾ ਕੈਪਟਨ ਅਮਰਿੰਦਰ ਸਿੰਘ ਨੇ ਗੁੱਡ ਕਾਸ ਆਫ ਦੀ ਛੁੱਟੀਆਂ ਔਖਾ ਦੀ ਸੋ ਮੈਂ ਪੰਜਾਬ ਦੀ ਜਨਤਾ ਨੂੰ ਬੇਨਤੀ ਕਰਨਾ कि ਹੈ ਕਿ ਆਪਾਂ ਪਛਾਣੀਏ ਮੁੱਖ ਮੰਤਰੀ ਉਹ ਹੋਣਾ ਚਾਹੀਦਾ ਹੈ ਜਿਹੜਾ ਬੰਦਾ ਸੋਬਰ ਹੋਏ ਸਟਰੋਂਗ ਹੋਏ ਡਿਸੀਸਿਵ ਹੋਏ ਜੀਦਾ ਕਰਦਾਰ ਹੋਏ ਜਿਨੇ ਕੰਮ ਕਰਕੇ ਦਿਖਾਇਆ ਹੋਏ ਤੋਂ ਆ ਇੱਕ ਬਹੁਤ ਅਹਿਮ ਮੋੜ ਤੇ ਪੰਜਾਬ ਆ ਗਿਆ ਕਿਉਂਕਿ ਪੰਜਾਬ ਦੇ ਇਲੈਕਸ਼ਨ ਹੈ ਤੇ ਪੰਜਾਬ ਨੂੰ ਡੋਬੂ ਵੀ ਸਕਦਾ साल कैप्टन ने ਨੇ ਝੂਠੀਆਂ ਸੌਵਾਂ ਖਾ ਕੇ ਲੋਕਾਂ ਨੂੰ ਝੂਠੇ ਵਾਅਦੇ ਕਰਕੇ ਅਜਿਹੇ ਵਾਅਦੇ ਕੀਤੇ ਜਿਹੜੇ ਲੋਕਾਂ ਨੇ ਸੋਚ ਵੀ ਨਹੀਂ ਸਕੇ ਆ ਚੀਜ਼ਾਂ ਸਾਨੂੰ ਮਿਲ ਜਾਣਗੀਆਂ ਤੋਂ ਇਸ ਕਰਕੇ ਵੋਟਾਂ ਲੈ ਲੀਆਂ ਪਰ ਉਹ ਜਿਹੜੇ ਲੋਕੀ ਸੌਵਾਂ ਖਾਣਗੇ ਝੂਠੇ ਵਾਅਦੇ ਕਰਨਗੇ ਫਾਰਮ ਭਰਉਣਗੇ ਇਹਦਾ ਮਤਲਬ ਆ ਉਹ ਲੋਕ ਹੈ ਜਿਹੜੇ ਠੱਗੀ ਮਾਰਨਾ ਚਾਹੁੰਦੇ ਆ ਸ਼੍ਰੋਮਣੀ ਅਕਾਲੀ ਦਲ ਜ਼ਬਾਨ ਦੀ ਇਤਿਹਾਸ ਗਵਾ ਹੈ ਕਿ ਜੋ ਕਿਹਾ ਉਹ ਕੀਤਾ ਹੈ ਸਦਾ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਮੁੱਖ ਮੰਤਰੀ ਬਣੇ ਕਿਉਂਕਿ ਉਹਨਾਂ ਨੇ ਜੋ ਕਿਹਾ ਕੀਤਾ ਲੋਕਾਂ ਨੂੰ ਵਿਸ਼ਵਾਸ ਹੈ ਕਿ ਸਦਾ ਬਾਦਲ ਤੇ ਉਹ ਅਸ਼ਰੋਮਨੀ ਕਾਲੀ ਦਲ ਤੇ ਐਨ ਬੀ ਐਸ ਪੀ ਗੱਟਜੋੜ ਤੇ ਕਿਉਂਕਿ ਆ ਪੁਰਾਣਾ ਗੱਟਜੋੜ 68 ਹੋਇਆ ਸੀ 96 ਹੋਇਆ ਸੀ ਤੇ ਪੂਰੇ ਪੰਜਾਬ 'ਚ ਇੱਕ ਤੂਫਾਨ ਇਕੱਠਾ ਹੋਇਆ ਸੀ ਸੋ ਆ ਇੱਕ ਪਾਰਟੀਆਂ ਗਰੀਬ ਦੀ ਗੱਲ ਕਰਦੀਆਂ ਆਮ ਜਨਤਾ कर ਗੱਲ ਕਰਦੀਆਂ ਉਹਨਾਂ ਵਾਸਤੇ ਲੜਾਈ ਲੜਦੀਆਂ ਸੋ ਦੋ ਤਾਕਤਾਂ ਇਕੱਠੀਆਂ हैं ਸ਼੍ਰੋਮਣੀ ਅਕਾਲੀ ਦਲ ਬੀਐਸਪੀ ਤੇ पी ਪੰਜਾਬ ਦੀ ਜਨਤਾ ਨੂੰ ਬੇਨਤੀ ਕਰਨਾ ਜਿੰਨੇ ਵੀ ਅੱਜ ਲੋਕ ਲੋਰਨਾ ਪਾਰਟੀਆਂ ਜਾ ਰਹੇ ਆ ਛੱਡ ਰਹੇ ਆ ਉਹ ਸਾਰੇ ਮੌਕਾਪ੍ਰਸਤ ਲੋਕ ਹੈ ਸ਼੍ਰੋਮਣੀ ਅਕਾਲੀ ਦਲ ਬੀਐਸਪੀ ਦੀ ਲੀਡਰਸ਼ਿਪ ਸਟਰੋਂਗ ਹੈ ਪਾਰਟੀ ਕੱਟੀ ਹੈ ਦੋ ਮਹੀਨੇ ਹੋ ਗਏ ਸਹੀ ਲੋਕਾਂ ਨੂੰ ਆਪਣੇ ਕੈਂਡੀਡੇਟ ਨੂੰ ਅਨਾਉਂਸ ਕੀਤੇ दो ਮਹੀਨੇ ਹੋ ਗਏ ਕੈਂਡੀਡੇਟ ਕੰਪੇਨ कर ਨੂੰ ਇੰਨਾਂ ਪਾਰਟੀਆਂ ਦੇ ਹਾਲੇ ਤੁਸੀਂ ਹਾਲਾਤ ਦੇਖਿਓ ਪਤਾ ਨਹੀਂ ਅੱਜ ਉਹ ਬੰਦਾ ਪਾਰਟੀ ਚ ਐ ਕੱਲ ਕਿਸੇ ਚ ਐ ਜਿਹੜੀ ਦੂਜੀਆਂ ਪਾਰਟੀਆਂ ਉਹ ਡੀਕਦੀਆਂ ਜੇ ਆਹ ਪਾਰਟੀ ਦਾ ਬੰਦਾ ਭੱਜ ਗਿਆ ਸੀ ਉਹਨੂੰ ਲੈ ਲਈਏ ਇੰਨਾਂ ਕਿਸੇ ਪਾਰਟੀ ਸਟੇਬਿਲਟੀ ਨਹੀਂ ਪੰਜਾਬ ਬਾਰਡਰ ਸਟੇਟ ਹੈ ਪੰਜਾਬ ਦੀ ਬਾਰਡਰ ਸਟੇਟ ਨੂੰ ਸਟੇਬਿਲਟੀ ਚਾਹੀਦੀ ਹੈ ਇੱਕ ਤਕੜਾ ਚੀਫ ਮਿਨਿਸਟਰ ਚਾਹੀਦਾ ਜਿਹੜਾ ਜਿੰਨੀਆਂ ਬਾਹਰਲੀਆਂ ਤਾਕਤਾਂ ਪੰਜਾਬ ਨੂੰ ਤੋੜਨ मैं पहले ਕਿ ਪੀਐਸ ਵੀ ਚੰਨੀ ਦੇ ਰਿਸ਼ਤੇਦਾਰਾਂ ਨੂੰ ਲੈ ਕੇ ਮਾਈਨਿੰਗ ਦੇ ਮੁੱਦੇ ਨੂੰ ਲੈ ਕੇ ਮੈਂ ਪਹਿਲੇ ਵੀ ਕਿਹਾ ਸੀ करोडा ਤੋਂ ਵੱਡਾ ਰੇਤ mafia ਪੰਜਾਬ ਦਾ ਚੰਨੀ ਮੁੱਖ ਮੰਤਰੀ ਹੈ ਅੱਜ ने ਰਿਸ਼ਤੇਦਾਰ ਤੇ ਰੇਡ ਹੋਈ ਹੈ ਦੇਖੋ ਕਰੋੜਾਂ ਰੁਪਏ ਕਪਲਾ ਕੀਤਾ ਕਰੋੜਾਂ ਰੁਪਏ ਪਿਛਲੇ 5 ਸਾਲ ਕਾਂਗਰਸੀ ਮੰਤਰੀਆਂ ਅੱਜ ਮੈਂ ਅਖਬਾਰ ਪੜ੍ਹਿਆ ਸੀ ਕਿ ਦੇਖੋ ਕਿੱਡਾ ਵੱਡੇ ਕਪਲੇ ਖੁੱਲੀ ਛੁੱਟੀ ਦਿੱਤੀ ਹੈ ਜਦੋਂ ਅਖਬਾਰਾਂ ਨੇ ਜਾਂ ਕਿਸੇ ਪਾਰਟੀ ਨੇ ਰੇਡ ਮਾਰੀ ਸੀ ਚੰਨੀ ਦੇ ਉੱਥੇ ਜਿੱਦੇ ਜਿੱਥੇ ਅਨੰਦਪੁਰ ਸਾਹਿਬ ਦੇ ਏਰੀਏ ਚ ਚੰਨੀ ਮੁੱਖ ਮੰਤਰੀ ਆਪ ਗਿਆ ਉੱਥੇ ਕਹਿਣ ਵਾਸਤੇ ਕਿ ਨਹੀਂ ਹੈ ਕਿਤੇ ਮੁੱਖ ਮੰਤਰੀ ਜਾਂਦਾ ਦੇਖ ਹੁਣ ਤੁਹਾਨੂੰ ਪਤਾ ਲੱਗੂਗਾ ਜਦੋਂ ਸਾਰੇ ਅੰਦਰ ਜਾਣਗੇ थैंक यू ਬੰਦ ਸਾਹਿਬ ਕਾਂਗਰਸ लग ਕਿਹਾ ਕਿ ਜਿਹੜੀ